दोस्तों ਤੁਸੀਂ देख रहे हो पंजाब टीवी खबर ਦਰਸ਼ਕੋ ਜੋ ਗੱਲ ਪਟਿਆਲਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦਰਬ ਦੇ ਵਿੱਚ ਸਾਡੀ ਗੱਲਬਾਤ ਪੰਚਾਨੰਦ ਗਰੀ ਜੀ ਨਾਲ ਹੋਈ ਸੋ ਉਹਨਾਂ ਦਾ ਕੀ ਕਹਿਣਾ ਬੇਅਦਬੀ ਦੀ ਘਟਨਾ ਵਾਲਾ ਵਿਅਕਤੀ ਆਸਤਾ ਭਾਵਨਾ ਕਰਕੇ ਮਾਤਾ ਦੀ ਮੂਰਤੀ ਕੋਲ ਚਲਾ ਗਿਆ ਦਰਸ਼ਕੋ ਆਪਣੇ ਕਮੈਂਟ ਕਰਕੇ ਦੱਸੋ ਇਹ ਭਾਵਨਾ ਔਰ ਦੇਖਦੇ ਆ ਪੰਚਾਨੰਦ ਗਰੀ ਜੀ ਦਾ ਕੀ ਕਹਿਣਾ ਅੱਜ ਸਾਡੇ ਨਾਲ ਪੰਚਾਨੰਦ ਗਰੀ ਜੀ ਗੁਰੂ ਜੀ ਮਹਾਰਾਜ ਮੌਜੂਦ ਨੇ ਜੋ ਬੇਅਦਬੀ ਦੀ ਘਟਨਾ ਕੱਲ ਹੋਈ ਆ ਉਸ ਦੇ ਦਰਮਿਆਨ ਉਸ ਦੇ ਸੰਦਰਭ ਦੇ ਵਿੱਚ ਅਸੀਂ ਗੁਰੂ ਜੀ ਨਾਲ ਪੰਚਾਨੰਦ ਗਰੀ ਜੀ ਨਾਲ ਗੱਲ ਕਰਾਂਗੇ ਅ ਨਮਸਕਾਰ ਪੰਡਿਤ ਜੀ ਬਟਾ ਜੀ ਹਾਂਜੀ ਆਪ ਗੁਰੂ ਜੀ ਕੀ ਕਹੋਗੇ ਜਿਹੜੀ ਅੱਜ ਕਾਲੀ ਦੇਵ ਦੇ ਮੰਦਿਰ ਕੱਲ ਘਟਨਾ ਹੋਈ ਆ ਜਿਹੜੀ ਘਟਨਾ ਹੋਈ ਆ ਬਹੁਤ ਨਿੰਦਨੀਆ ਯੋਗ ਹੈ ਸ਼ਰਮਨਾਕ ਹੈ ਜੀ ਲੇਕਿਨ ਪ੍ਰਸ਼ਾਸਨ ਜੀ ਪਰਚਾ ਦਰਜ ਕਰਤਾ ਜੀ ਪਰਚਾ ਦਰਜ ਕਰਨ ਤੋਂ ਬਾਅਦ ਟੋਟਲ ਅਸੀਂ ਉਹਨਾਂ ਨੂੰ 9 ਵਜੇ ਤੱਕ ਦਾ ਟਾਈਮ ਦਿਆ ਸੀ ਤਸੱਲੀ ਕਰਾਉਣ ਲਈ ਜੀ ਤਾਂ है ਨੇ ਸਾਰੀਆਂ ਚੀਜ਼ਾਂ ਬਿਲਕੁਲ ਕਲੀਅਰ ਕਰਤੀਆਂ ਉਹ ਜਿਹੜਾ ਬੰਦਾ ਹੈ ਉਹ ਜਿਸ ਪਿੰਡ ਤੋਂ ਹੈ ਉਹਦੀ ਮਾਂ ਕਾਲੀ ਦੀ ਚੌਂਕੀ ਲਗਾਂਦੀ ਹੈ ਉਹ ਨੰਗੇ ਪੈਰ ਮਾਂ ਕਾਲੀ ਦੇ ਮੰਦਰ ਆਂਦੇ ਰਹੇ ਨੇ ਹਰ ਸ਼ਨੀਵਾਰ ਜੀ ਉਹ ਸਾਰੀਆਂ ਚੀਜ਼ਾਂ ਅਸੀਂ ਦੇਖ ਲਈਏ ਸਾਡਾ ਮੈਨ ਸੀ ਵੀ ਕਿਸੇ ਦੀ ਪਿੱਛੇ ਸਾਜਿਸ਼ ਨਾ ਹੋਵੇ ਕਿਉਂਕਿ बहुत हो ਘਟਨਾਵਾਂ ਬਹੁਤ ਹੋ ਚੁੱਕੀਆਂ ਸੁਣਨ ਚਾਹ ਰਿਹਾ ਜੀ ਉਹ ਸੁਣਨ ਚਾਹ ਰਿਹਾ ਵੀ ਉਹ ਕਹਿ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਉਹ ਮਦਬੁੱਧੀ ਸੀ ਪਾਗਲ ਸੀ ਜਾਂ ਕੁਝ ਹੋ ਕੇ ਕੀ ਨਾ ਕੋਈ ਮਦਬੁੱਧੀ ਸੀ ਨਾ ਕੋਈ ਪਾਗਲ ਸੀ ਜੀ ਉਹ ਭਾਬੂ ਖੋ ਗਿਆ ਮੰਦਰ ਦੇ ਅੰਦਰ ਭਾਬੂ ਖੋ ਕੇ ਉਸਨੇ ਇਹ ਜੀ ਹਰਕਤ ਕੀਤੀ ਲੇਕਿਨ ਉਹਦੀ ਸਾਰੀ ਫੈਮਿਲੀ ਦੀ ਬੈਕਗ੍ਰਾਉਂਡ ਹੈ ਕਿ ਮਾਂ ਕਾਲੀ ਦੇ ਉਹ ਭਗਤ ਨੇ ਟੋਟਲ ਮਾਮਲਾ ਹੱਲ ਕਰਿਆ ਕਿਉਂਕਿ ਰਾਜਨੀਤੀ ਲੋਕ ਇਸ ਨੂੰ ਦੂਜੀ ਰੰਗਤ ਦੇਣਾ ਚਾਹੁੰਦੇ ਸੀ ਅਸੀਂ ਭਾਈਚਾਰਾ ਕਾਇਮ ਰੱਖੇ ਜੀ ਔਰ ਸਾਡੀ ਸਭ ਤੋਂ ਵੱਡੀ ਮੰਗ ਇਹ ਸੀ ਕਿ ਪਿੱਛੇ ਤੜੀਆਂ ਕੋਈ ਜੀ ਕਿਉਂਕਿ ਪਹਿਲਾਂ ਹਰਮੰਦਰ ਸਾਹਿਬ ਚ ਹੋਇਆ ਗੁਰਦੁਆਰਿਆਂ ਚ ਹੁੰਦਾ ਆ ਰਿਹਾ ਲੁਧਿਆਣੇ ਕੀਤਾ ਜਿਹਦਾ ਵੇ कहीं ना कहीं कोई ਕੋਈ ਰਾਜਨੀਤੀ ਸ਼ਰਾਰਤ नहीं है, लेकिन ਲੇਕਿਨ ने बड़ी ਬੜੀ ਸੂਝ ਬੂਝ ਦਿਨਾਨ ਸਾਡੀ ਸਾਰੀ ਤਸੱਲੀ ਕਰਾਈ ਹੈ ਜਿਸ और ਅਸੀਂ रात ਔਰ ਅੱਜ ਰਾਤ ਨੂੰ 9 ਵਜੇ ਅਸੀਂ ਹੁਣ ਮਾਤਾ ਦੀ ਮੂਰਤੀ ਦਾ ਸ਼ੁੱਧਿਕਰਣ ਕਰਾਂਗੇ ਇਸ਼ਹਾਰਨ ਕਰਾ ਕੇ ਕਿਉਂਕਿ ਉਸਨੇ ਮੂਰਤੀ ਨੂੰ ਟੱਚ ਕਰੇ ਇਸ ਕਰਕੇ ਸ਼ੁੱਧਿਕਰਣ ਜ਼ਰੂਰੀ ਹੈ ਇਸ ਲਈ ਮੈਂ ਸਪੈਸ਼ਲ ਆਇਆ ਹਾਂ ਰਾਤ ਨੂੰ 9 ਵਜੇ ਮਾਤਾ ਦੀ ਸ਼ੁੱਧਿਕਰਣ ਕਰਾਂਗੇ ਸਾਡਾ ਪ੍ਰਸ਼ਾਸਨ ਵੱਲੋਂ ਜੋ ਉਹਨਾਂ ਨੇ ਸਾਨੂੰ ਤਸੱਲੀ कि ਕਹੋਗੇ गुरु ਜੀ ਜੇ ਜੋ ਕੱਲ ਕਹਿ ਕਹਿ ਰਹੇ ਸੀਗੇ ਇੱਕ ਗੱਗੀ ਪੰਡ ਜੀ ਵੀ ਕਹਿ ਰਹੇ ਸੀ ਇਹ ਹੋਰ ਵੀ ਆਪਣੇ ਮੰਦਰ भी ਅ ਪੰਡਿਤ ਸੀਗੇ ਜੋ ਵੀ ਬਾਹਰ ਕਹਿ ਰਹੇ ਸੀਗੇ ਵੀ ਮਤਲਬ ਇਹ ਘਟਨਾ ਨੂੰ ਮਤਲਬ ਗਲਤ ਹੋਇਆ ਜਾਂ ਮਤਲਬ ਤੁਸੀਂ ਕਹਿ ਰਹੇ ਹੋ ਵੀ ਮਤਲਬ ਇਹ ਵੀ ਇੱਕ ਬੰਦ ਆਪਣਾ ਉਹਨੇ ਚੱਪੀ ਪਾ ਲਈ ਜਾ ਕੇ ਜਾਂ ਮਤਲਬ ਇਹ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਇਹ ਘਟਨਾ ਤਾਂ ਗਲਤੀ ਹੈ ਹਾਂਜੀ ਘਟਨਾ ਗਲਤ ਹੈ ਲੇਕਿਨ ਜਿਸ ਢੰਗ ਨਾਲ ਅਸੀਂ ਜੀ ਉਹ ਸ਼ਰਾਰਤ ਨਹੀਂ ਹੈ ਇਸ ਕਰਕੇ ਅਸੀਂ ਭਾਈਚਾਰਾ ਬਣਿਆ ਰਹੇ ਕਿਉਂਕਿ ਸਾਡੇ ਮਾਨਸ ਨੂੰਹਾਂ ਦੇ ਰਿਸ਼ਤੇ ਨੇ ਦੋ ਕੌਮ ਨੂੰ ਟੀਆਂ ਨੂੰ ਲੜਨ ਲਈ ਬਾਰ-ਬਾਰ ਇਹ ਜੀ ਹਰਕਤਾਂ ਹੁੰਦੀਆਂ ਨੇ ਉਹ ਅਸੀਂ ਕਲੀਅਰ ਕਰਨਾ ਚਾਹੁੰਦੇ ਸੀ ਵੀ ਦੇ ਪਿੱਛੇ ਕੋਈ ਇਹੋ ਜੀ ਪਲਾਨਿੰਗ ਤਾਂ ਨਹੀਂ तो ਨਹੀਂ ਲੱਗਦਾ ਵੀ ਇਲੈਕਸ਼ਨਾਂ ਦੇ ਨੇੜੇ ਇਹ ਬੇਅਦਬੀਆਂ ਪਹਿਲਾਂ ਦਰਬਾਰ ਸਾਹਿਬ ਹੋਈ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੁਣ ਮੰਦਿਰ ਦੇ ਵਿੱਚ ਹੋਈ ਹੈ ਕੀ ਲੱਗਦਾ ਤੁਹਾਨੂੰ ਕਹੀਂ ਨਾ ਕਹੀਂ ਇਹ ਚੀਜ਼ਾਂ ਹੈ ਤਾਂ ਖਤਰਨਾਕ ਜੀ ਇਲੈਕਸ਼ਨ ਦੇ ਵਿੱਚ ਬੰਬ ਬਲਾਸਟ ਹੋਣਾ ਹੋਰ ਹੋਣਾ ਜੀ ਔਰ ਇਦਾਂ ਦੀ ਬੇਅਦਬੀਆਂ ਨਹੀਂ ਘਟਣਾ ਹੋਣੀ ਆ ਲੇਕਿਨ ਇਹਦੇ ਪਿੱਛੇ ਅਗਰ ਕੋਈ ਸ਼ਰਾਰਤ ਨਿਕਲਦੀ ਤਾਂ ਅਸੀਂ ਉਸੇ ਢੰਗ ਨਾਲ ਅੱਲਾ ਜਿਹੜੀ ਕਵਰੇਜ ਹੋ ਰਹੀ ਸੀਗੀ ਦੁਪਹਿਰ ਆਪਣਾ 12 1 ਵਜੇ 2 ਵਜੇ ਜੋ ਵੀ ਹੋ ਰਹੀ ਸੀਗੀ ਉਸ ਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਜੋ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਨਹੀਂ ਆਏ ਉੱਥੇ ਮੌਜੂਦ ਨਹੀਂ ਸੀਗੇ ਜਾਂ ਜੋ ਆਪਣੇ ਮੰਦਰ ਕਮੇਟੀ ਦੇ ਪੰਡਤ ਜੀ ਹੋਗੇ ਜਾਂ ਸਿਕਿਉਰਟੀ ਉੱਥੇ ਕੋਈ ਬਾਹਰ ਨਹੀਂ ਆਈ ਉਹ ਅੰਦਰ ਰਹੇ ਨੇ ਉਸ ਦੇ ਦਰਮਿਆਨ ਮਤਲਬ ਕੀ ਕਹੋਗੇ ਇਹਦੇ ਵਿੱਚ ਦੇਖੋ ਉਸ ਚ ਜਿਸ ਜਿਹੜਾ ਮੰਦਰ ਦਾ ਸੁਪਰਡੈਂਟ ਹੈ ਉਸ ਨੂੰ 2 ਦਿਨ ਦੇ ਅੰਦਰ ਹਟਾ ਦਿੱਤਾ ਜਾਏਗਾ ਇਹ ਪ੍ਰਸ਼ਾਸਨ ਨੇ ਮੰਨ ਲਿਆ ਉਹ ਜਿਹੜੀ ਸਕਿਉਰਟੀ ਹੈ ਉਹ ਹਟਾ ਦਿੱਤੀ ਜਾਊਗੀ ਇਹ ਸਾਰੀਆਂ ਚੀਜ਼ਾਂ ਫਾਈਨਲ ਹੋ ਚੁੱਕੀਆਂ ਨੇ ਗੁਰੂ ਜੀ ਕੀ ਲੱਗਦਾ ਹੈ ਮਤਲਬ ਸਿਕਿਉਰਟੀ ਨੂੰ ਹਟਾਉਣ ਤੇ ਜਾਂ ਪੰਡਤ ਜੀ ਨੂੰ ਜਾਂ ਜੋ ਮਤਲਬ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਹਟਾ ਦਿੱਤਾ ਜਾਊਗਾ ਇਹਦੇ ਨਾਲ ਵੀ ਮਤਲਬ ਪਛਤਾ ਜੋ ਮਤਲਬ ਜੋ ਬੇਅਦਵੀ ਹੋਈ ਉਹ ਸਾਫ ਹੋ ਜਾਏਗੀ ਉਦਾ ਉਹ ਮਹਾਂ ਜੀ ਬੇਅਦਬੀ ਜਿਹੜੀ ਹੋਈ ਹੈ ਉਹਦੇ ਲਈ ਸ਼ੁੱਧੀ ਕਰਨਾ ਹੈ ਮੰਤਰ ਉਚਾਰਨਾ ਦਾ ਮੂਰਤੀ ਦਾ ਸ਼ੁੱਧੀਕਰਨ ਹੋਊਗਾ ਮਾਈ ਦਾ ਇਸ਼ਨਾਨ ਹੋਊਗਾ ਉਹ ਧਾਰਮਿਕ ਜਿਹੜੀ ਸਾਡੀ ਵਿਦਵਤਾ ਹੈ ਉਹਦੇ ਮੁਤਾਬਿਕ ਹੋਊਗਾ ਓਕੇ ਜੀ ਲੇਕਿਨ ਗੱਲ ਤੁਸੀਂ ਕਹਿ ਰਹੇ ਹੋ ਵੀ ਮਤਲਬ ਇਹ ਉਹਨੇ ਭਾਵਨਾ ਦੇ ਵਿੱਚ ਕੀਤਾ ਕੁਝ ਪੰਡਤ ਜੀ ਪੰਡਤ ਕਹਿ ਰਹੇ ਨੇ ਜਾਂ ਮਤਲਬ ਤੁਹਾਡੇ ਦਰਮ ਦੇ ਕਹਿ ਰਹੇ ਨੇ ਮਤਲਬ ਵੀ ਇਸ ਤਰ੍ਹਾਂ ਮਤਲਬ ਇਹ ਰੰਗਤ ਨਹੀਂ ਹੈ ਇਹ ਮਤਲਬ ਇਹ ਗਲਤ ਹੋਇਆ ਤੁਸੀਂ ਕਹਿ ठीक है अभी मतलब ये असि शुद्धिकरण करा मांगे या ने बिल्कुल ही गलत होया देखो जीडी जी, गलत तो असि भी कह रहे हैं गलत होया जी, जी, जी, लेकिन ओ जेड़ा गलत होया ओ शरारत नहीं है किसी दी पीछे कोई शरारत वज्जो नहीं होया है अगर शरारत वज्जो हुंदा असि उस ढंग गलत तो है ही माता दे सिंहासन चढ़ना ही गलत है ਬਿਲਕੁਲ ਅਪਵਿੱਤਰਤਾ ਹੋਈ ਹੈ ਸ਼ੰਘਾਸ਼ਨੋ ਰੂ ਮੂਰਤੀ ਇਸੇ ਕਰਕੇ ਉਹਦਾ ਸ਼ੁੱਧੀਕਰਨ ਕੀਤਾ ਜਾ ਰਿਹਾ ਹੈ ਲੇਕਿਨ ਜਿਹੜੀ ਚੀਜ਼ ਅਸੀਂ ਸੋਚਦੇ ਸੀ ਵੀ ਕਿਸੇ ਬੰਦੇ ਨੇ ਕੋਈ ਪੈਸਾ ਦੇ ਕੇ ਜਾਂ ਕਿਸੇ ਚੀਜ਼ ਨੂੰ ਦੇ ਕੇ ਸ਼ਰਾਰਤ ਕਰਾਈ ਹੈ ਉਹ ਨਹੀਂ ਨਿਕਲੀ ਇਸ ਕਰਕੇ ਅਸੀਂ ਲੋਗ ਉਸਤੇ ਪਰਚਾ جے جے کاروائی نہیں ہوندی تا اس تو بعد ਤੁਹਾਡਾ ਕੀ ਸਦਰ ਹੋਊਗਾ کاروائی ਹੋਗੀ ਬੇਟਾ ਨਾ ਹੋਣਾ ਤਾਂ ਸਵਾਲ ਹੀ ਨਹੀਂ ਪਰਚਾ ਦਰਜ ਰਾਤੀ ਹੋ मैं ਮੈਂ ਗੁਰੂ ਜੀ करके ਹੁਣ ਪਿੱਛੇ ਇੰਟਰਵਿਊ ਕਰਕੇ ਆਇਆ ਨੀਚੇ ਉਹ ਕਹਿ ਰਹੇ ਸੀ ਕਿ ਬੇਅਦਬੀ ਜੇ ਕਟਨਾ ਨੂੰ ਹਲੇ ਕੋਈ ਅੰਜਾਮ ਨਹੀਂ 3 ਦਿਨ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੇ ਹਾਂਜੀ ਕਿ ਪਰਚਾ ਰਾਤੀ ਜੀ ਮੈਂ ਲਗਾਤਾਰ 2:30 ਵਜੇ ਤੱਕ ਰਾਤ ਪ੍ਰਸ਼ਾਸਨ ਦੇ ਟੱਚ 'ਚ ਸੀ ਸਵੇਰੇ ਅਸੀਂ ਉਹਨਾਂ ਨੂੰ 9 ਵਜੇ ਤੱਕ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਉਹਦੀਆਂ ਸਾਰੀਆਂ ਫੋਨ ਡਿਟੇਲ ਪਿੰਡ ਦੀ ਡਿਟੇਲ ਸਭ ਕੁਝ ਸਾਨੂੰ ਦਿੱਤਾ ਸਾਡੀ ਤਸੱਲੀ ਹੋਈ ਹੈ ਅਸੀਂ ਤਾਂ ਹੀ ਜਾ ਕੇ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਾਂ ਤਿੰਨ ਦਿਨ ਦੇ ਐਲਟੀਮੇਟਮ ਦੀਆਂ ਹੈ ਹੋਰ ਹੈ ਉਹ ਇਹ ਨੇ ਵੀ ਜਿਹੜੀਆਂ ਪ੍ਰਸ਼ਾਸਨ ਦੇ ਨਾਲ ਗੱਲਾਂ ਹੋਈਆਂ ਨੇ ਅਗਰ ਉਹਨਾਂ ਨੂੰ ਪੂਰਾ ਨਹੀਂ ਕਰਦੀ ਪ੍ਰਸ਼ਾਸਨ ਫਿਰ ਅਗਲੀ ਰਣਨੀਤੀ ਬਣੂਗੀ ਜੀ ਠੀਕ ਹੈ ਜੀ ਇਹ ਸਾਨੂੰ ਸਾਡੇ ਨਾਲ ਪੰਚਾਨਾਦ ਗਿਰੀ ਜੀ ਸੋ ਦੇਖਦੇ ਰਹੋ ਪੰਜਾਬ ਟੀਵੀ ਧੰਨਵਾਦ